ਮੈਂ ਜਦੋਂ ਤੇਰੇ ਖਾਬ ਵਾਲੇ ਰਾਤੁਰਿਆ ਮੈਂ ਤੁਰਿਆ ਬੜਾ ਨਾ ਮੈਂ ਤੁ ਜਾਵੇ ਮੁੜਿਆ ਉਹ ਜਿਵੇਂ ਰੰਦ ਪੰਨੇ ਨਾਲ ਪੰਨੇ ਛੁੜਦੇ ਮੈਂ ਰਵਾ ਨਾ ਵਾਂਗੂ ਤੇਰੇ ਨਾਲ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ੜੇ तेले गवाने तारे अड़े जो कर दे मजाक ओ हस लण दे जो तानी कस दे उना नु कस लण